ਪਾਪਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕੋਈ ਕੌਮ ਨੂੰ ਸੰਤ ਦੇ ਸਿਪਾਹੀ ਮਿਲਿਆ ਉਹ ਮਿਲਿਆ ਸੀ ਸੰਤ ਪਾਪਾ ਚਰਨਾਰ ਸਿੰਘ ਖਾਲਸਾ ਪੰਡਰਾਵਾਲਾ ਤੇ ਜਦੋਂ 2 ਜੂਨ ਨੂੰ ਇੱਕ ਪਾਰਕ ਦੀਆਂ ਫੌਜਾਂ ਤੇ ਤਿੰਨ ਮੁਲਕਾਂ ਦੀ ਹੋਰ ਫੌਜ ਨੇ ਜਿਹੜੀ ਕਾਲ ਤੱਕ ਸਾਹਿਬ ਨੇ ਜਿੱਤ देखो एक कुतारा का कृष्णा संत बाबा जर्लाल सिंह जितने संत सी वो पैगंबर सी प्यार सी जेड़ा ओदे दूर अंदेसी आया जेड़ा काटा दीप सिंह ਕਰਕੇ ਉਹਨਾਂ ਨੇ ਲਿਖਿਆ ਕਿ ਉਹ ਕਟਾ ਕਦੀ ਪਤਾ ਨਹੀਂ ਹੁੰਦਾ ਪਰ ਅਸੀਂ ਭਾਰਤ ਸਰਕਾਰ ਨੂੰ ਔਰ ਭਾਰਤੀਆ ਏਜੰਸੀਆਂ ਨੂੰ ਇੱਕ ਮੁਕਾਮ ਨਹੀਂ ਦਿੰਦੇ ਇੱਕ ਜਦੋਂ ਟੁੱਟ ਕੇ ਸਿੱਖਾਂ ਨੂੰ ਸਿੰਘਾਂ ਨੂੰ ਮਾਰਿਆ ਜਾ ਰਿਹਾ ਸੀ ਉਦੋਂ ਇੱਕ ਦੋੜਾ ਸਿੱਖ ਪੜਿਆ ਕਰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੌਏ ਜਿਉ ਜੋ ਮੰਨੂ ਬੱਟਦਾ ਅਸੀਂ ਤੂੰ ਸੁਆਏ ਹੋਏ ਅਸੀਂ ਇੱਕ ਦੀਪ ਸਿੱਧੂ ਜੀ ਇਤ ਕਰ ਦਤਾ ਇੱਥੇ ਆ ਕੇ ਵੇਖੋ ਇੱਥੇ ਲੱਖਾਂ ਦੀ ਗਣਤੀ ਵਿੱਚ ਦੀਪ ਇੱਕ ਭਾਰਤ ਦੀਆਂ ਏਜੰਸੀਆਂ ਦੇ ਉਹਦੇ ਇੱਕ ਬਹੁਤ ਵੱਡੀ ਚਪੇੜਾ ਤੁਸੀਂ ਜਿਹੜੀ ਘਰਾਉਣੀ ਹਰਕਤ ਕੀਤੀ ਤੁਸੀਂ ਉਹਨੂੰ ਗੋਲੀ ਮਾਰ ਕੇ ਇੱਕ ਟਰਾਮਾ ਕੀਤਾ ਇੱਕ ਨਾਲ ਜਨਾਨੀ ਪਾ ਦਿੱਤੀ ਉਹਦੀ ਛਿੱਧੀ ਤੋਂ ਬਾਅਦ ਇਹ ਦੁਨੀਆਂ ਜਿਹੜੀਆਂ ਸਾਰੀਆਂ ਪਰਤਾਂ ਉਹ ਗੇਸ਼ ਦਿੱਤੀਆਂ कौम ਨੂੰ ਪਤਾ ਕਿ ਉਹ ਕੋਮੀ ਜੋਧਾ ਸੀ ਤੁਸੀਂ ਜੰਨੇ ਮਰਚੀ ਇਲਜਾਮ ਲਾ ਲੇ ਤੁਹਾਡੇ ਸਾਰੇ ਝੁੱਠੇ ਹੋ ਗਏ ਤੇ ਅੱਜ ਜਿਹੜੀ ਕੋਮ ਆ ਉਹ ਕੋਮੀ ਜੋਧੇ ਨੂੰ ਜਿੱਥੇ ਯਾਦ ਕਰ ਰਹੀ ਆ ਉੱਤੇ ਸਤਿਗੁਰਦੇ ਚਰਨਾਂ ਦੇ ਵਿੱਚ ਇਹ ਵੀ ਬੇਨਤੀ ਕਰ ਰਹੀ ਆ ਕਿ ਦੀਪ ਸਿੰਘ ਜੋਧੇ ਉਹ ਪੜਨ ਤੋਂ ਲੈਣ ਤੋਂ ਬਿਨਾ ਹੁਣ ਸਿੱਖਾਂ ਦਾ ਗੁਜ਼ਾਰਾ ਨਹੀਂ ਇੱਜ਼ਤ ਹੋਰ ਜਿਹੜੀਆਂ ਛਿੱਧੀਆਂ ਨੇ ਉਹ ਬਰਥ ਨਹੀਂ ਚੜਗੀਆਂ ਤੇ ਬਹੁਤ ਜਲਦੀ ਜਿਹੜਾ ਸਿੱਖਾਂ ਦਾ ਕੌਮੀ ਕਰਤਾਲਸਾਨਾ ਉਹ ਪੜੇਗਾ ਹਾ ਪੀਆ ਕਰੋ ਉਹ ਕਿਹਦਾ ਕੰਦਸਾ ਉਹ ਵਾਏ ਜੀ